ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੰਡ ਜੀ ਜੀ ਜੀ ਜੀ ਕਮਲਜੀਤ ਸਿੰਘ ਬਰਾੜਪੁਰ ਹੈ ਜੀ ਇਹ ਆਲਾ ਪਪਾ ਜੀ ਹਾਲ ਵਧੀਆ ਤੁਸੀਂ ਪੋਸਟ ਪਾਈ ਸੀ ਮੈਨੂੰ ਕਿਸੇ ਨੇ ਭੇਜੀ ਆ ਉਹ ਵੀ ਸੰਤਾਂ ਦੀ ਤਾਰੀਫ ਕਰ ਤਰੀਫ ਨਹੀਂ ਕਰਣੀ ਆ ਬੰਦੇ ਕਾਗਜ਼ ਪਾਲਟੀ ਆ ਸਰ ਕਾਗਜ਼ ਪਾਲਟੀ ਦਾ ਕੀ ਮਤਲਬ ਹੈ ਤੂੰ ਤਰੀਫ ਕਰਨ ਹੁਣ ਤੈਨੂੰ ਪੁੱਛ ਆਪਣੀ ਵਿਚਾਰਧਾਰਾ ਲੜਾਈ ਹੈ ਵਿਚਾਰਧਾਰਾ ਤੇਰੀ ਆਪ ਦੀ ਹੋਊਗੀ ਤੂੰ ਮੇਰੇ ਤੇ ਕਿਉਂ ਥੋਪ ਰਿਹਾ ਆਪਦੀ ਵਿਚਾਰਧਾਰਾ ਬਈ ਤੂੰ ਕਿਵੇਂ ਕਰਦਾ ਬਈ ਨਹੀਂ ਕਰਨਾ ਚਾਹੀਦਾ ਸਰ ਸਿੰਘ ਤੂੰ ਨਾ ਕਰ ਭਾਈ ਤੈਨੂੰ ਕੋਣ ਦੱਸਦਾ ਕਰਨਾ ਕੀ ਤੇਰੀ ਆਪ ਦੀ ਸੋਚ ਆ ਮੇਰੀ ਆਪਣੀ ਸੋਚ ਆ ਤੂੰ ਕਿਵੇਂ ਕਹਿ ਸਕਦਾ ਮੇਰਾ ਦਿਮਾਗ ਇਸ ਤੋਂ ਤਰ੍ਹਾਂ ਵਿਗੜ ਗਿਆ ਤੇ ਇਹ ਇਲੈਕਸ਼ਨ ਹਾਰ ਕੇ ਤੇ ਭਾਜੀ ਗੱਲ ਆਪਦੀ ਹੈਗੀ ਕਮਾਲ ਕਰਦੇ ਭਾਜੀ ਜਦੋਂ ਆਪਾਂ ਕਾਂਗਰਸ ਪਾਰਟੀ ਜੁੜੇ ਹੋਏ ਆ ਜਦੋਂ ਤੂੰ ਜੰਮਿਆ ਸੀ ਉਦੋਂ ਕਾਂਗਰਸੀ ਸੀ ਕਿ ਕਿ ਸਿੱਖ ਸੀਗਾ ਮੈਨੂੰ ਇਹਨਾਂ ਗੱਲ ਦੱਸ ਤੇਰਾ ਜਿਹੜੀ ਦੁਨੀਆ ਦੇ ਵਿੱਚ ਆਪਾਂ ਜੰਮੇ ਆ ਮੇਰੀ ਗੱਲ ਸੁਣ ਧਿਆਨ ਨਾਲ ਤੂੰ ਆਪ ਤੂੰ ਆਪ ਦੇ ਜੋ ਕਰਨਾ ਕਰੀ ਚੱਲ ਤੇਰੀ ਆਪ ਦੀ ਵਿਚਾਰਤਾ ਹੈ ਤੇਰੀ ਆਪ ਦੀ ਸੋਚ ਆ ਤੂੰ ਦੂਜੇ ਕਰ ਪੈਰੋਕਾਰ ਮੈਂ ਮੰਨਦਾ ਨਹੀਂ ਨਹੀਂ ਤੂੰ ਕਿਵੇਂ ਕਹਿ ਸਕਦਾ ਯਾਰ ਇਹ ਗੱਲ ਕਿਸੇ ਤੇ ਯਾਰ ਕਾਂਗਰਸ ਦੀ ਗੱਲ ਕਿੱਥੋਂ ਆ ਗਈ ਇੱਥੇ ਕਾਂਗਰਸ ਤਾਂ ਗੱਲ ਹੀ ਨਹੀਂ ਹੈਗੀ ਕਾਂਗਰਸ ਦੀ ਗੱਲ ਕਿੱਥੋਂ ਆ ਗਈ ਹਾਂਜੀ ਅਜਾ ਤਨਮਸਤ ਕੋਣਾ ਕੋਈ ਨਹੀਂ ਨਹੀਂ ਜਿਹੜੇ ਤੁਸੀਂ ਬਾਬਿਆਂ ਨੂੰ ਕਹਿੰਦੇ ਹੋ ਪਰ ਇਹ ਬਿਲਕੁਲ ਗਲਤ ਗੱਲ ਕਰ ਰਹੇ ਹੋ ਤੁਸੀਂ ਭਾਜੀ ਓ ਯਾਰ ਸਿਮਰਨ ਮੰਡ ਜੀ ਮੈਂ ਆਪਦੀ ਪੱਗ ਲਾ ਕੇ ਕਿਸੇ ਦਾ ਬੁੱਤ ਨਹੀਂ ਸਾਫ ਕਰਦਾ ਮੈਨੂੰ ਪੱਗ ਦੀ ਆਪਦੀ ਦਸਤਾਰ ਦੀ ਅਹਿਮੀਅਤ ਪਤਾ ਏ ਮੈਨੂੰ ਸਾਜੀ ਹੋਇਆ ਸ਼ਹੀਦ ਹੋਇਆ ਅਗਲਾ ਬੰਬ ਦਾ ਸ਼ਹੀਦ ਹੋਇਆ ਕੌਣ ਸ਼ਹੀਦ ਹੋਇਆ ਅਰਜੀਵ ਗਾਂਧੀ ਜੀ ਨਹੀਂ ਰਜੀਵ ਗਾਂਧੀ ਤੇ ਤੈਨੂੰ ਪੱਗ ਲਾ ਕੇ ਹੋਰ ਤੂੰ ਕੱਪੜਾ ਨਹੀਂ ਮਿਲਣਾ ਤੈਨੂੰ ਨਹੀਂ ਨਹੀਂ ਨਹੀਂ ਸੁਣ ਮੇਰੀ ਗੱਲ ਤੇਰੀ ਇਸ ਘੱਟੀਆਂ ਤੇ ਗੰਦੀ ਹਰਕਤ ਨਾਲ ਸਿੱਖਾਂ ਦਾ ਚਿਹਰਾ ਪੂਰੀ ਦੁਨੀਆ ਦੇ ਵਿੱਚ ਕਿੱਦਾਂ ਮਾੜਾ ਹੋਇਆ ਹੈ ਤੈਨੂੰ ਲੱਗਦਾ ਸੀ ਵੀ ਸੋਨੀਆ ਗਾਂਧੀ ਜਾਂ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਤੈਨੂੰ ਕੋਈ ਅਹੁਦਾ ਰੁਤਬਾ ਦੇ ਦੂ ਤੈਨੂੰ ਇਹ ਲੱਗਦਾ ਨਹੀਂ ਨਹੀਂ ਨਹੀਂ ਸਾਡੀ ਅਸੀਂ ਅਸੀਂ ਤਾਂ ਪੰਜ ਸਾਲ ਹੀ ਅਸੀਂ ਤਾਂ ਪੰਜ ਸਾਲ ਹੀ ਉਹ ਤਾਂ ਲੰਘ ਗਿਆ ਕੋਈ ਅਸਾਂ ਤੁਹਾਡੇ ਕੰਮੇ ਕਰਵਾ ਕੇ ਗਾ ਰਹੇ ਹਾਂ ਸੋਚ ਹੀ ਨਹੀਂ ਸੀ ਸਿੱਖੀ ਨਹੀਂ ਨਹੀਂ ਅਸੀਂ ਨਾ ਮੀਟ ਖਾਈਏ ਨਾ ਸ਼ਰਾਬ ਖਾਈਏ ਨਾ ਆਂਡਾ ਖਾਈਏ ਨਾ ਕੁਝ ਵੀ ਖਾਂਦੇ ਪੱਗ ਨਾਲ ਕਿਸੇ ਅਵਲਾ ਦਾ ਕਿਸੇ ਲੋੜਬੰਦ ਦਾ ਪਿੰਡਾਂ ਤੇ ਸਿਰ ਤਾਂ रहे ਜਾ ਸਕਦਾ ਪੱਗ ਨਾਲ ਕਿਸੇ ਦਾ ਪੁੱਤ ਨਹੀਂ ਤੇ ਨਹੀਂ ਇਹ ਭਾਰਦਰਦਨ ਦੇਖੋ ਭਾਜੀ ਇਹ ਭਾਰਦਰਦਨ ਸੀ ਮੇਰਾ ਮਤਲਬ ਨਹੀਂ ਬਣਦਾ ਮੇਰੀ ਸੋਚ ਤੇ ਉੱਤੇ ਕਿੰਤੂ ਪਰੰਤੂ ਕਰਦਾ ਮੈਂ ਤੇਰੀ ਤੇ ਉਹ ਸੋਚ ਤੇ ਨੀ ਕਰਦਾ ਹਾਲਾਂਕਿ ਤੇਰੀ ਸੋਚ ਫੁੱਤੂਆ ਤੇ ਘਟੀਆ ਹੈ ਤੂੰ ਸਿੱਖ ਨਹੀਂ ਨਹੀਂ ਨਹੀਂ ਮੈਂ ਸੰਤ ਨੂੰ ਮੰਨਦਾ ਨਹੀਂ ਮੈਂ ਸੰਤ ਤੈਨੂੰ ਕੌਣ ਕਹਿੰਦਾ ਸੰਤ ਬਣ ਕੇ ਉਹ ਕਤੀੜ ਬੰਦਾਂ ਤੋਂ ਡੂਠ ਹੈਗੀਆਂ ਨੇ ਉਹ ਚੱਜ ਦਾ ਬੰਦਾ ਜਿਸ ਦਾ ਜਿਹਦੀ ਮਾੜੀ ਮੋਟੀ ਸੋਚ ਹੋਵੇ ਉਹ ਚੱਜ ਦਾ ਬੰਦਾ ਕਹੇ ਮੈਂ ਸੰਤਾਂ ਨੂੰ ਮੰਨਦਾ ਨਹੀਂ ਕੇ ਵੀ ਕੀ ਜੋ ਮਰਜੀ ਤੁਸੀਂ ਬੋਲੀਓ ਆਪਾ ਸੁਣੋ ਸੁਣੋ ਤੂੰ ਆਪਦੀ ਸੋਚ ਆਪਦੇ ਤੱਕ ਸੀਮਤ ਰੱਖ ਤੂੰ ਆਪਦੀ ਸੋਚ ਆਪਦੇ ਤੱਕ ਸੀਮਤ ਰੱਖ ਮੇਰੀ ਕੋਸ ਡਿਲੀਟ ਕਰ ਸਮਝ ਮੇਰੀ